हां सुन साब ले रंगया तू सूली ते टंगया मेनू प्यार चाहिदा ए दे दे ततھوں हो पग तेरी नेड़या दिल ਕੁੱਟ के है ਫੜਿਆ मेरे ਆ ਸਰਦਾਰਾ ਵੇ ਤੈਨੂੰ ਦਿਲ ਵਿੱਚ ਹੈ ਜੜਿਆ ਹਏ ਅੱਖਾਂ ਦੀ ਬੋਲੀ ਵੇ ਤੂੰ ਖਾਬ ਨਾ ਰੋਲੀ ਵੇ ਸਭ ਓਕੇ ਹੋ ਗਏ ਆਏ ਭਾਬੀ ਮੇਰੀ ਬਣੂ ਵ ਚੋਲੀ ਵੇ है चूड़ा लाल मेरे आउंदे ने ख्याल तेरे तू सेरा बनयाए बैठियां नाल तेरे मुल प्यार दा तारूंगी खुशियां खिलाऊंगी अपने सिर तों डैवी बेबे -बे तेरी पानी वारूंगी a hey.